ਕਿਉਂਕਿ ਅਕੋਰਡਿੰਗ ਟੂ ਗਾਈਡਲਾਈਨਸ ਅਸੀਂ ਜ਼ਿਆਦਾ ਇਕੱਠ ਨਹੀਂ ਕਰ पाए ਤਾਂ ਅਸੀਂ ਇਲੈਕਸ਼ਨ ਕਮਿਸ਼ਨ ਦੇ ਅਨਸਾਰ ਹੀ ਜਿੰਨੇ ਥੋੜੇ ਜੇ ਸਾਥੀਆਂ ਨੂੰ ਬੁਲਾਇਆ ਅੱਜ ਅਸੀਂ ਸਾਰੇ ਮਿਲ ਕੇ ਇਹ ਕੋਈ ਮੇਰੀ ਨੋਮੀਨੇਸ਼ਨ ਨਹੀਂ ਇਹ ਸਾਡੇ ਸਾਰੇ ਰਾਜਪੁਰਾ ਟੀਮ ਦੀ ਨੋਮੀਨੇਸ਼ਨ ਹੈ ਇਹ ਨੋਮੀਨੇਸ਼ਨ ਕਰਕੇ ਆਏ ਆਂ बहुत ਛਾਏ ਬੜੀ ਖੁਸ਼ੀ ਹੈ ਔਰ ਅਸੀਂ ਤੁਹਾਡੇ ਮਾਧਮ ਇਹ ਵੀ ਕਹਨੇ ਆ ਕਿ बार आम ਆਦੀ ਪਾਰਟੀ ਦੀ ਸੀਟ ਰਾਜਪੁਰਾ ਦੀ ਜਿੱਤ ਕੇ ਦੇਵਾਂਗੇ ਔਰ ਆਮ ਆਦੀ ਪਾਰਟੀ ਦਾ ਝੰਡਾ ਰਾਜਪੁਰਾ ਵਿੱਚ ਲਹਿਾਵਾਂਗੇ ਮੈਡਮ ਤੁਸੀਂ ਜਾ ਰਹੇ ਹੋ ਪ੍ਰਚਾਰ ਕਰ ਰਹੇ ਹੋ ਇਸ ਤਰ੍ਹਾਂ ਕੋਲ ਕਿੰਨਾ ਦਾ ਹੰਧਾਨ ਲੱਗਿਆ ਬਹੁਤ ਅੱਛਾ ਹੰਧਾਰਾ ਮਿਲ ਰਿਹਾ ਹੁਣ ਤਾਂ ਲੋਕ ਇਹ ਕਹਿਣ ਲੱਗੇ ਕਿਉਂਕਿ ਸਾਡਾ ਡੋਰ ਟੂ ਡੋਰ ਆਮ ਆਦੀ ਪਾਰਟੀ ਸ਼ੁਰੂ ਤੋਂ ਡੋਰ ਟੂ ਡੋਰ ਕਰਦੀ ਹੈ ਸਾਡਾ ਦੋ ਦੋ ਤਿੰਨ ਤਿੰਨ ਵਾਰ ਡੋਰ ਟੂ ਡੋਰ ਹੋ ਗਿਆ ਲੋਕ ਸਾਨੂੰ ਦੂਰੋਂ ਭਾਈ ਝਾੜੂ ਵਾਲੇ ਆ ਆदमी ਪਾਰਟੀ ਦਾ ਸਮਰਥਨ ਕਰਦੇ ਆ ਜੀ ਜਿਹੜਾ ਇਕੱਠਾ ਹੋ ਕੇ ਅੱਜ ਪਿੰਡੂ ਉਹਨਾਂ ਤੋਂ ਆਇਆ भी ਲਈ ਆਇਆ ਵੀ ਸਾਨੂੰ ਅੱਗੇ ਸਾਡਾ ਵਿਕਾਸ ਹੁੰਦਾ ਵਿਖਿਆ ਵੀ ਮੈਮ ਸਾਡੇ ਬਣਗੇ ਵੀ ਅੱਗੇ ਸਾਡੇ ਮੈਮ ਬਣਦੇ ਨੇ ਜੀ ਆਪਣੇ ਐਮ ਐਲ ਏ ਬਣਦੇ ਨੇ ਤੇ ਸਾਡੇ ਹਲਕੇ ਦਾ ਵਿਕਾਸ ਕਰਨਗੇ بے ਰੋਜ਼ਗਾਰ ਜਿਹੜੇ ਮੁੱਦੇ ਤੁਰੇ ਫਿਰਦੇ ਨੇ ਉਹਨਾਂ ਵਾਸਤੇ ਰੋਜ਼ਗਾਰ ਪੈਦਾ ਕਰਨਗੇ ਤੇ ਜਿਹੜੇ ਸਾਡੇ ਗਲੀਆਂ ਨਾਲੀਆਂ ਜੋ ਵੀ ਸੀਵਰੇਜ ਦਾ ਹੈਗਾ ਸਾਡਾ ਕੰਮ ਉਹ ਥੋੜੇ ਹੋਰ ਪਿੰਡ ਦੇ ਕੀ ਕੀ ਮੁੱਦੇ ਨੇ ਜੀ ਜਿਨ੍ਹਾਂ ਤੋਂ ਲੈ ਕੇ ਤੁਸੀਂ ਆ ਪਾਰਟੀ ਦਾ ਸਮਰਥਨ ਕਰ ਰਹੇ ਹੋ ਸਾਡਾ ਮੇਨ ਸਾਡਾ ਹੈਗਾ ਜੀ ਮੁੱਦਾ ਪਾਣੀ ਦਾ ਜੀ ਪਾਣੀ ਦਾ ਵਿਕਾਸ ਨਹੀਂ ਹੈਗਾ ਜੀ ਸਾਡੇ ਜਦੋਂ ਵੀ بارش ਹੁੰਦੀ ਹੈ ਜੀ ਆਪਣੇ ਤਾਂ ਖੇਤਾਂ 'ਚ ਪਾਣੀ ਦਾ ਵਿਕਾਸ ਹੈ ਨਹੀਂ ਜੀ ਸਾਡੇ ਛੱਪੜ ਸਾਰੇ ਮੱਲੇ ਪਏ सर नाम मेरा नाम ਕੀ ਗੱਣਾ ਚਾਹੋਗੇ ਸਰ ਜੀ ਤੁਹਾਡਾ ਕੀ ਨਾਮ ਤੁਹਾਡਾ ਮੇਰਾ ਨਾਮ ਸਰ ਜੀ ਸੁਖਵਿੰਦਰ ਸਿੰਘ ਹੈ ਹਾਂ ਜੀ ਕਿਹੜੀ ਜਗ੍ਹਾ ਤੋਂ जी ਪੂਰਨੇ ਪਿੰਡ ਤੋਂ ਆ ਅੱਛਾ ਜੀ ਹਾਂ ਜੀ ਤੁਸੀਂ ਨੀਨਾ ਮਿੱਤਰ ਜੀ ਆਮ ਆਦਮੀ ਪਾਰਟੀ ਦੇ ਨਾਲ ਜੁੜੇ ਹੋ ਹਾਂ ਜੀ मतलब ये पानी ਦਾ મતલબ ਕਿ ਜਿੰਨਾ ਸਾਰਾ ਪਿੰਡ ਦਾ ਪਾਣੀ ਆ મતલਬ ਕਿ ਇੱਕ ਸਾਈਡ ਤੋਂ ਨਿਕਲਦਾ ਲੜਾਈਆਂ ਝਗੜੇ ਹੁੰਦੇ ਨੇ ਪਿੰਡ ਦੇ ਵਿੱਚ ਹਾਂ ਜੀ ਤੇ ਨਾ ਹੀ ਸਾਡੇ ਪਿੰਡ ਦੇ ਵਿੱਚ जी ਵਗੈਰਾ ਨਾ ਹੀ ਕੁਛ ਹੈ ਜੀ મતલਬ ਕਿ ਜਿਹਦੇ ਕਰਕੇ ਅਸੀਂ ਸਾਰਾ ਪਿੰਡ ਪਰੇਸ਼ਾਨ ਆ ਫਸਲਾਂ ਵਗੈਰਾ ਸਾਡੀਆਂ ਸਾਰੀਆਂ ਬਰਬਾਦ ਹੋ ਰਹੀਆਂ ਨੇ મતલਬ ਕਿ ਨਾ ਸਾਨੂੰ ਕੋਈ ਉਧਰਲੀ ਸਾਈਡ ਤੋਂ ਨਾ ਕੋਈ ਪਤਾ ਜੀ